ਕਹਿੰਦਾ ਕਿ ਸਿਗਰਟ ਸ਼ੌਕ ਤੇ ਆਦਤ ਨਹੀਂ ਇਹ ਜ਼ਜਬਾਤ ਨਾ ਪੀਂਦੀ ਤਾਂ ਪੀਂਨਾ ਅੱਧੀ ਰਾਤ ਦੇ ਵੇਲੇ ਮੈਂ ਪਾਗਲ ਨਹੀਂ ਹੋਦੀ ਯਾਦ ਸਤਾਂਦੀ ਐ ਤਾਂ ਪੀਂਨਾ ਇਹ ਸਿਗਰਟ ਵਿੱਚ ਕੋਈ ਹਕਮਤ ਨਹੀਂ ਇਹ ਫਿਕਰ ਘਟਾਂਦੀ ਐ ਤਾਂ ਪੀਂਨਾ ਪਤਾ ਇਹ ਮਿਲਣਾ ਉਸ ਕੋਈ ਨਹੀਂ ਇਹ ਉਮਰ ਗਟਾਂਦੀ ਐ ਤਾਂ ਪੀਂਨਾ